ਕਦੀ ਦਿਲ ਦੇ ਵਰਕੇ ਫੋਲਵਿੰਗ ਉਤੇ ਮੇਰਾ ਨਾ ਤੇ ਨਹੀਂ ਲਿਖਿਆ ਕਦੀ ਦਿਲ ਦੇ ਵਰਕੇ ਫੋਲਵਿੰਗ ਉਤੇ ਮੇਰਾ ਨਾ ਤੇ ਨਹੀਂ ਲਿਖਿਆ कि केフォルवे उते मेराना तेनी दिखेया तेनु दिल च वसाई जानवे कैसी तेरी बे बेपरवाही जानवे जिंदे मेरी मार मुकाई जानवे ਜੀ ਕੇ ਫੋ ਸਾਡੇ ਤਾਂ ਸਾਂ ਤੇਰੇ ਨਾਲ ਸੋਹਣਿਆਂ ਜਾਣੇ ਨਾ ਤੂੰ ਦਿਲ ਵਾਲਾ ਹਾਲ ਸੋਹਣਿਆਂ ਕਰਨੀਆਂ ਗੱਲਾਂ ਤੇਰੇ ਨਾਲ ਸੋਹਣਿਆਂ ਦਿਲ ਵਿੱਚ ਬੜੇ ਨੇ ਸਵਾਲ ਸੋਹਣਿਆਂ and